ਯਾਰਾਂ ਦਾ ਮੈਂ ਰੱਖਿਆ ਨਹੀਂ ਯਾਰਾਂ ਨੇ ਆ ਝਾੜਿਆ ਲਵੀ ਡਵੀ ਬੰਦਾ ਨਹੀਂ ਗਰੁੱਪ ਵਿੱਚ ਬਾੜਿਆ ਯਾਰੀਆਂ ਨਮਾਉਣ ਨੂੰ ਨਹੀਂ ਕਿੰਨੇ ਸਿਰ ਪਾੜਿਆ ਜਗਾ ਫਿਰੇ ਲੈਣ ਨੂੰ ਨਹੀਂ ਕੰਮ ਤੇਰੇ ਮਾੜਿਆ ਯਾਰੀ ਬੜੀ ਔਖੀ ਹੈ ਕਮਾਈ ਨਾ ਤਾਂ ਕੋਈ